ਹਾਲੋ ਸਾਥੀ ਕਾ ਮਿੱਤਰੋ ਕੀ ਹਾਲ ਚਾਲ ਕਰਦੇ दिया ਨਵੇਂ वीडियो ਦੀ ਸ਼ੁਰੂਆਤ ਤੁਹਾਡੇ ਆਪਦੇ ਚੈਨਲ ਮਾਲਵਾ ਬੈਲਟ ਜ਼ੋਨ ਦੇ ਵਿੱਚ ਤੇ ਆਪਾਂ ਜਿਹੜਾ ਹੈਗਾ ਇੱਕ ਖਾਲੀ ਗਰਾਊਂਡ ਦੇ ਵਿੱਚ ਆ ਗਏ ਆ ਤੇ ਖਾਲੀ ਗਰਾਊਂਡ ਦੇ ਵਿੱਚ ਆਉਂਦਾ ਵੀ ਇੱਕ ਰੀਜ਼ਨ ਆ ਰੀਜ਼ਨ ਕੀ ਆ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਵਿਖਾਉਣਾ ਬੜੀ ਵਧੀਆ ਚੀਜ਼ ਲੱਗੀ ਮੈਨੂੰ ਤੇ ਉਸ ਚੀਜ਼ ਦਾ ਜਿਹੜੀ ਤੁਹਾਨੂੰ ਅੱਜ ਦਿਖਾਉਣ ਲੱਗਿਆ ਵਾ ਕੀ ਚੀਜ਼ ਆ ਉਹ ਇਲੈਕਟ੍ਰਿਕ ਸਕੂਟੀ ਆ फाइनली दोस्तों ਜਿਹੜੀ ਇਹ ਵਾਲੀ ਸਕੂਟੀ ਹੈ ਇਲੈਕਟ੍ਰਿਕ ਸਕੂਟੀ ਆ ਠੀਕ ਆ ਤੇ ਕੰਪਨੀ ਆ ਜ਼ੈਲ ਤੇ ਐਕਸ ਵੇਰੀਐਂਟ ਜਿਹੜਾ ਆਪਾਂ ਸਕੂਟੀ ਦਾ ਹੈਗਾ ਵਾ ਤੇ ਜਿਹੜੀ ਅੱਜ ਦੇ ਟਾਈਮ ਦੇ ਵਿੱਚ ਪੰਜਾਬ ਦੇ ਵਿੱਚ ਆਪਣੇ ਬਹੁਤ ਜ਼ਿਆਦਾ ਚੱਲ ਰਹੀ ਆ ਕਿਉਂਕਿ ਜਿੱਦਾਂ ਜਿੱਦਾਂ ਪੈਟਰੋਲ ਦੀ ਕੀਮਤਾਂ ਵਧੇ ਜਾਂਦੀਆਂ ਵਾ ਓਦਾਂ ਓਦਾਂ ਕੋਈ ਨਵੀਂ ਚੀਜ਼ ਦੀ ਇਨਵੈਂਸ਼ਨ ਤੇ ਇਹ ਜਿੰਨਾਂ ਦੇ ਹੈਗੇ ਤੁਹਾਨੂੰ ਦਾ ਰਿਵਿਊ ਵੀ ਕਰਾਉਂਗਾ ਉਹਨਾਂ ਤੋਂ ਪੁੱਛਾਂਗੇ ਵੀ ਆਪਾਂ ਆਪਣੇ ਮਿੰਟੂ ਹੁਣਾਂ ਦੀ ਸਕੂਟੀ ਆ ਤੇ तो ਤੋਂ ਪਹਿਲਾਂ ਤੇ ਆਪਾਂ ਇਹਦੀ ਗੱਲ ਕਰੀਏ ਫਰੰਟ ਤੋਂ ਤਾਂ ਫਰੰਟ ਤੇ ਵਿੱਚ ਜਿੱਦਾਂ ਐਕਟਿਵਾ ਦੇ ਕਰਕੇ ਆਉਂਦੀ ਆ ਉਦਾਂ ਹੀ ਕੀਤੀ ਹੋਈ ਆ ਇੱਥੇ ਇੱਕ ਲਾਈਟ ਦਿੱਤੀ ਹੋਈ ਆ ਤੇ ਇੱਥੇ ਨੰਬਰ ਪਲੇਟ ਲਾਉਣ ਵਾਸਤੇ ਉਹ ਜਿਹੜੀ ਦਿੱਤੀ ਹੋਈ ਆ ਤੇ ਅੰਪੀਅਰ ਤੇ ਉਸ बाद ਬਾਅਦ एक लाइट ਲਾਈਟ ਇੱਧਰ ਆ ਗਈ ਤੇ ਜਿਹੜੀਆਂ ਛੋਟੀਆਂ ਲਾਈਟਾਂ ਹੁੰਦੀਆਂ ਜਿਹੜੀਆਂ ਆਪਣੇ ਨਾਲ ਸਾਈਡ ਤੇ ਲੱਗਿਆ ਹੁੰਦੀਆਂ ਵਾ ਉਹ ਇਹਦੇ ਉੱਪਰ ਦਿੱਤੀ ਹੋਈ ਆ ਠੀਕ ਆ ਤੇ ਸਾਈਡ ਦੇ ਉੱਤੇ ਜਿਹੜੇ ਇਹਨਾਂ ਦੇ ਇੰਡੀਕੇਟਰ ਦਿੱਤੇ ਹੋਏ ਆ ਤੇ ਥੱਲੇ ਵੀ ਇੱਧਰ ਅਸੈਸਰੀ ਪੂਰੀ ਲੱਗੀ ਹੋਈ ਆ ਤੇ ਨਾਲ ਥੱਲੇ ਵੀ ਐਂਪੀਅਰ ਦੀ ਬੈਚਿੰਗ ਦਿੱਤੀ ਹੋਈ ਆ ਤੇ ਜੇ ਆਪਾਂ ਇਹਦੇ ਸ਼ੌਕਰ ਦੀ ਗੱਲ ਕਰੀਏ ਤਾਂ ਪ੍ਰੋਪਰ ਤੇ प्रोपर ਇਧਰ ਸ਼ੋਕਰ ਦਿੱਤੇ ਹੋਏ ਆ ਜਿੱਤਾ ਬਾਕੀ ਸਕੂਟਰੀਆਂ ਦੀ ਤਰ੍ਹਾਂ ਤੇ ਉਸ हाँ ਬਾਅਦ ਹਾਂ ਵਧੀਆ ਹੁੰਦਾ ਵਾ ਤੇ ਉਦਾਂ ਜਿਹੜੇ ਟਾਇਰ ਆ ਤੇ ਟਾਇਰ ਇਧਰ ਥੱਲੇ ਦਿੱਤੇ ਹੋਏ ਆ ਤੇ ਇਧਰ ਫੇਰ ਇਹਨਾਂ ਦਾ ਲੋਗੋ ਲੱਗਿਆ ਹੋਇਆ ਵਾ ਤੇ ਸਾਈਡ ਦੇ ਉੱਤੇ ਜਿਹੜੇ ਇਲੈਕਟ੍ਰੋਨਿਕ ਇਲੈਕਟ੍ਰਿਕ ਇਲੈਕਟ੍ਰੋਨਿਕ ਜਿਹਨੂੰ ਆਪਾਂ ਜਿਵੇਂ ਜੀ ਵੀ ਕਹਿ ਸਕਦੇ ਹੋ ਉਵੇਂ ਤੁਸੀਂ ਕਰ ਲਓ ਇਲੈਕਟ੍ਰੋਨਿਕ ਵੀ मैं एसे भी अपने इदर पर ने, प्रोपर ਇਹਨੂੰ ਜਿਹੜੀ ਮੈਂ ਇਸੇ ਵੀਡੀਓ 'ਚ ਤੁਹਾਨੂੰ ਦੱਸਦਾ ਪਿਆਵਾਂ ਵੀ ਆਪਣੇ ਇੱਧਰ ਪੰਜਾਬ ਦੇ ਵਿੱਚ ਜ਼ਿਆਦਾ ਇਲੈਕਟ੍ਰੋਨਿਕ ਸਕੂਟੀ ਕਹਿ ਦਿੰਦੇ ਆ ਪਰ ਇਲੈਕਟ੍ਰੋਨਿਕ ਨਹੀਂ ਇਲੈਕਟ੍ਰਿਕ ਸਕੂਟੀ ਹੈਗੀ ਐ ਇਹ ਉਸ ਤੋਂ ਬਾਅਦ ਜਿਹੜਾ ਪੈਰ ਰੱਖਣ ਵਾਸਤੇ ਬੜਾ ਸੋਹਣਾ ਇੱਕ ਇਹਨਾਂ ਨੇ ਮੈਟ ਦਿੱਤਾ ਹੋਇਆ ਵਿਛਾਉਣ ਵਾਸਤੇ ਪ੍ਰੋਪਰ ਐਕਸੈਸਰੀ ਲੱਗੀ ਹੋਈ ਆ ਜਿਹੜਾ ਇੱਧਰਲੇ ਪਾਸੇ ਸਪੇਸ ਕੁਝ ਵੀ ਚੀਜ਼ ਜਿੱਦਾਂ ਮੋਬਾਈਲ ਵਗੈਰਾ ਜਾਂ ਕੁਝ ਵੀ ਚੀਜ਼ ਤੇ ਉਸ बाद ਬਾਅਦ ਇਹਦੇ ਪਾਪਾ ਤੇ ਬੈਕ ਦੀ ਗੱਲ ਕਰੀਏ ਤਾਂ ਟਾਇਰ टायर ਹੋਇਆ ਪ੍ਰੋਪਰ ਚੋੜਾ ਟਾਇਰ ਆ ਕੋਈ ਪਤਲਾ ਟਾਇਰ ਨਹੀਂ ਹੈਗਾ ਤੇ ਵਿੱਚ ਜਿਹੜੀ ਸੈਂਟਰ ਦੇ ਆ ਇੱਥੇ ਇਹਨਾਂ ਨੇ ਮੋਟਰ ਦਿੱਤੀ ਹੋਈ ਆ ਤੇ ਨਾਲ ਆ ਜਿੱਦਾਂ ਸਾਰਾ ਮਤਲਬ ਹੁੰਦਾ ਵਾ ਬ੍ਰੇਕ ਸਿਸਟਮ ਵਗੈਰਾ ਉਹ ਦਿੱਤਾ ਹੋਇਆ ਸਾਰਾ ਤੇ ਸ਼ੌਕਰ ਦੀ ਗੱਲ ਪਰ ਇਹਦੇ ਜਿਹੜਾ ਸੈਂਟਰ ਦੇ ਵਿੱਚ ਨਹੀਂ ਦਿੱਤਾ ਹੋਇਆ ਇੱਕ ਸਾਈਡ ਤੇ ਦਿੱਤਾ ਹੋਇਆ ਦੋਨੋਂ ਸਾਈਡ ਦੇ ਉੱਪਰ ਦਿੱਤਾ ਹੋਇਆ ਵਾ ਤੇ ਉਸ ਤੋਂ ਬਾਅਦ ਜੇ ਕੋਈ ਸਾਈਡ ਤੇ ਜਿੱਦਾਂ ਮਤਲਬ ਕੋਈ ਲੜਕੀ ਵਗੈਰਾ ਚਲਾਉਂਦੇ ਆ ਤਾਂ ਸਾਈਡ ਦੇ ਉੱਤੇ ਇਹਨਾਂ ਨੇ ਉਹ ਦਿੱਤਾ ਹੋਇਆ ਪੂਰਾ ਆਪਣਾ ਪ੍ਰੋਪਰ ਪੈਰ ਰੱਖਣ ਨੂੰ ਦਿੱਤਾ ਹੋਇਆ ਤੇ ਇਧਰਲੇ ਪਾਸੇ ਜਿਹੜੇ ਇਹਨਾਂ ਦੇ ਥੱਲੇ ਦਿੱਤਾ होया ਵਾ ਤੇ ਫਿਰ ਇਧਰਲੇ ਸਾਈਡ ਬੈਟਚਿੰਗ ਆ ਗਈ ਤੇ ਹੁਣ ਜਿਹੜੀ ਆਪਾਂ ਗੱਲ करिए ਤਾਂ ਇਹਨੂੰ ਔਨ ਕਰੀਏ ਆਪਣੀ ਸਕੂਟੀ ਤਾਂ ਇਦਾਂ ਔਨ ਹੋ ਕੇ ਇਦਾਂ ਆਪਣਾ ਮੀਟਰ ਆ ਜਾਂਦਾ ਵਾ ਮੀਟਰ ਦੇ ਉੱਪਰ ਇੱਥੇ ਤੁਹਾਨੂੰ ਬੈਟਰੀ ਦਾ ਵਗੈਰਾ ਸਾਰਾ ਕੁਝ ਦਿਖਾਉਂਦਾ ਵਾ ਉੱਪਰ ਠੀਕ ਆ ਫਿਰ ਇਧਰਲੇ ਪਾਸੇ ਅੰਪੀਅਰ ਦੀ ਬੈਟਚਿੰਗ ਆ ਗਈ ਇਧਰਲੇ ਪਾਸੇ ਇੰਡੀਕੇਟਰ ਆ ਗਿਆ ਇਧਰਲੇ ਸਾਈਡ ਇੰਡੀਕੇਟਰ ਆ ਗਿਆ ਇੱਥੇ ਰੈਡੀ ਦੀ ਆਪਸ਼ਨ ਆ ਜਾਂਦੀ ਹੈ ਜਦੋਂ ਮੰਨ ਕੇ लाइट ਦਾ सिस्टम आ गया उस ਤੋਂ ਬਾਅਦ ਜੇ ਇੱਧਰ ਕਰੀਏ ਗੱਲ ਤਾਂ ਇੱਥੇ ਵੀ ਲਾਈਟ ਆਨ ਆਫ ਆਨ ਆਫ ਦਾ ਆ ਗਿਆ ਤੇ ਇੱਧਰ ਆਨ ਆਫ ਇੰਡੀਕੇਟਰ ਜਿੱਦਾਂ ਵੇਖੋ ਇੰਡੀਕੇਟਰ ਚੱਲ ਪਿਆ ਤੇ ਜੇ ਇੱਧਰ ਕਰਾਂਗੇ ਵਿੱਚ ਸੈਂਟਰ 'ਚ ਨੱਪਾਂਗੇ ਤਾਂ ਆਫ ਹੋ ਜਾਊਗਾ ਉਧਰ ਕਰਾਂਗੇ ਤਾਂ ਇੱਧਰ ਵਾਲਾ ਚੱਲ ਪੈਂਦਾ ਵਾ ਤੇ ਇੱਧਰਲੀ ਸਾਈਡ ਲਾਈਟ ਤੇ ਇਧਰ हाई बीम ਲੋ बीम ਕਰਨ वाला ਆ ਗਿਆ ਤੇ ਇਧਰ ਆਨ ਆਫ ਕਰਨ ਵਾਲਾ ਆ ਗਿਆ ਹੁਣ ਇੱਕ ਚੀਜ਼ ਇਹਦੇ ਵਿੱਚ ਤੁਹਾਨੂੰ ਦਿਖਾਵਾਂ ਇਧਰ गया ਨਾ एक चीज ਤੇ ਇੱਕ ਚੀਜ਼ ਤੁਹਾਨੂੰ ਜਿਹੰਦੇ ਚ ਦਿਖਾਵਾਂ ਤਾਂ ਸਾਰੀ ਇਹ ਚੀਜ਼ ਮੈਂ ਵੀ ਹੈਰਾਨ ਜਾ ਹੋਇਆ ਸੀਗਾ ਵੀ ਜਿਹੜੀ ਆ ਚੀਜ਼ ਜੇ ਆਪਣੀ ਇਲੈਕਟ੍ਰਿਕ ਸਕੂਟੀ ਆ ਤੇ ਇੱਥੇ ਸਵਲ ਵਾਲਾ ਕਿਉਂ ਦਿੱਤਾ ਹੋਇਆ ਲੱਗਿਆ ਹੋਇਆ ਇਹਦੇ ਤੇ ਤੁਹਾਨੂੰ ਮੈਂ ਬਾਅਦ ਚ ਦੱਸੂਗਾ ਇਸ ਚੀਜ਼ ਕੀ ਆ ਤੇ ਸਾਈਡ ਤੇ ਆਪਾਂ ਜੇ ਗੱਲ ਕਰੀਏ ਤਾਂ ਇੱਧਰ ਇਹਨਾਂ ਨੇ ਫੋਨ ਚਾਰਜ ਲਾਉਣ ਵਾਲਾ ਵੀ ਦਿੱਤਾ ਹੋਇਆ ਇੱਕ USB ਪੋਰਟ ਦਿੱਤਾ ਹੋਇਆ ਵਾ ਠੀਕ ਆ ਤੇ ਉੱਪਰ ਲਿਖਿਆ ਵੀ ਹੋਇਆ ਪਾਵਰ ਆਊਟਲਟ USB ਇਹਦੇ 'ਚ ਤੁਸੀਂ USB ਲਾ ਕੇ ਤੇ ਆਪਦਾ ਫੋਨ ਵੀ ਚਾਰਜ ਕਰ ਸਕਦੇ ਹੋ ਤੇ ਇੱਧਰਲੇ कोड़ ਵਗੈਰਾ ਦਿੱਤਾ ਹੋਇਆ ਤੇ ਸਕੂਟੀ स्कूटी ਕੋਡ कोड़ ਹੋਇਆ ਉਸ ਤੋਂ ਬਾਅਦ ਜੇ ਆਪਾਂ ਇਹਨਾਂ ਦੇ ਗਲੋਬ ਬਾਕਸ ਦੀ ਗੱਲ ਕਰਦੇ ਆ ਤਾਂ ਇਹ ਕਿੱਦਾਂ ਖੁੱਲਦਾ ਵਾ ਇਹ ਆਪਾਂ ਉਹਨਾਂ साइड ਪੁੱਛਦੇ ਆ ਮੈਂ ਸਾਈਡ ਤੋਂ ਕੋਈ ਦਿੱਤਾ ਨਹੀਂ ਹੋਇਆ ਇਹ ਸਾਰਾ ਤੇ ਇਹ ਆਪਣਾ ਭਰਾ ਨੂੰ ਪੁੱਛਦੇ ਆ ਆਪਾਂ ਵੀ ਇਹ ਕਿੱਦਾਂ ਵਾ ਤੇ ਦੂਸਰੀ ਚੀਜ਼ ਇੱਧਰ ਇਹ ਹੈ ਵੀ ਇੱਕ ਤਾਂ ਲੇਡੀਜ਼ ਤੇ ਜਿਹੜੀ ਬੈਨ ਨੂੰ ਉਹ ਹੈਗੀ ਹੈਗੀ ਆ ਪੈਰ रख ਸਕਦਾ ਵਾ ठीक है ਇਹ ਦਿੱਤਾ ਹੋਇਆ ਵਾ ਤੇ जो ਹੁਣ ਇਹਦੇ ਚ ਆਪਾਂ ਬੈਟਰੀ ਦੀ ਗੱਲ ਕਰੀਏ ਤਿੰਦੇ ਚ ਚਾਰ ਬੈਟਰੀਆਂ ਜਿਹੜਾ ਭਰਾ ਦੱਸਦਾ ਵਾ ਠੀਕ ਆ ਤੇ ਸਕੂਟੀ ਆ ਚਾਰ ਬੈਟਰੀਆਂ ਤੇ ਇਹ ਘੱਟੋ ਘੱਟ ਵੀ ਚੱਲ ਜਾਂਦੀ 80 ਤੋਂ 60 ਤੋਂ 80 ਕਿਲੋਮੀਟਰ ਦੇ ਵਿੱਚ ਵਿੱਚ ਜਿਹੜੀ ਇਹ ਸਕੂਟੀ ਚੱਲਦੀ ਆ ਜੇ ਆਪਾਂ ਇਹਨਾਂ ਦੀ ਸਪੀਡ ਦੀ ਗੱਲ ਕਰਾਂਗੇ ਤਾਂ ਹੁਣ ਤੁਹਾਨੂੰ ਇਸ ਚੀਜ਼ ਬਾਰੇ ਮੈਂ ਜਿੱਦਾਂ आप दूजी पेट्रोल ਵਾਲੀ ਸਕੂਟਰੀ स्टार्ट ਕਰਦੇ ਆ ਉਦਾਂ ਹੀ ਇਹਨੂੰ ਬ੍ਰੇਕ ਨੱਪ ਕੇ ਆਹ ਬਟਨ ਨੱਪੀ ਰੱਖਣਾ ਹੁੰਦਾ ਵਾ ਫਿਰ ਇਹ ਸਟਾਰਟ ਹੁੰਦੀ ਆ ਤੇ ਉਸ ਤੋਂ ਬਾਅਦ ਇਹਦੀ ਜੇ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਕੀ ਆ ਹਾਈ ਤੇ ਲੋ ਲੋ ਦੇ ਵਿੱਚ ਕੀ ਆ ਜਾਂਦਾ ਜਦੋਂ ਆਪਾਂ ਸਕੂਟੀ ਸਟਾਰਟ ਕਰ ਦਿੰਨੇ ਆ ਲੋ ਦੇ ਵਿੱਚ ਪਾ ਦਿੰਨੇ ਤਾਂ ਇਹਦੀ ਸਪੀਡ ਜਿਹੜੀ ਤੇ ਜੇ ਆਪਾਂ ਹਾਈ ਕਰ ਦਿੰਨੇ ਆ ਤਾਂ ਇਹਦੀ ਸਪੀਡ ਆ ਜਿਹੜੀ ਵੱਜ ਜਾਂਦੀ ਹੁੰਦੀ ਹੈ ਆਟੋਮੈਟਿਕ ਵੱਜ ਜਾਂਦੀ ਹੁੰਦੀ ਆ ਤੇ ਤੁਹਾਨੂੰ वेखो लो ਵੀ ਦਿਖਾ ਦਿੰਨਾ उपर ਲੋ ਕੀਤਾ ਤਾਂ ਇਹਦੇ ਉੱਪਰ 1 ਲਿਖਿਆ ਆਉਂਦਾ ਵਾ ਜੇ दो ਮੈਂ आ गया ਤਾਂ मतलब ਲਿਖਿਆ ਆ ਗਿਆ ਤਾਂ ਮਤਲਬ ਇਹ ਡਬਲ ਜੀਡੀ ਇਹਦੀ ਪਾਵਰ ਹੋ ਜਾਂਦੀ ਆ ਤੇ ਇਹਨੂੰ ਆਪਾਂ ਹੁਣ ਕਰ ਦਿੰਨੇ ਆ ਬੰਦ ਤੇ ਤੁਹਾਨੂੰ ਦੀ ਹੁਣ ਡਿੱਗੀ ਖੋਲ ਕੇ ਜੇ ਜੇ ਆਪਾਂ ਡਿੱਗੀ ਦੀ ਗੱਲ ਕਰੀਏ ਤਾਂ ਡਿੱਗੀ ਦੇ ਵਿੱਚ ਇਹਨਾਂ ਨੇ ਨਾ ਇੱਕ ਪਾਉ ਦਿੱਤਾ ਹੋਇਆ ਵਾ ਜੇ ਸਪੋਜ਼ ਕਰੋ ਤੁਹਾਡੀ ਸਕੂਟੀ ਖੜੀ ਆ ਤੇ ਮੰਨ ਕੇ ਚਲੋ ਬੈਟਰੀ ਤੁਸੀਂ ਜ਼ਿਆਦਾ ਨਹੀਂ ਯੂਜ਼ ਕਰਨੀ ਚਾਹੁੰਦੇ ਤਾਂ ਇੱਥੋਂ ਤੁਸੀਂ ਇਹਦੀ ਜਿਹੜੀ ਪਾਵਰ ਆਫ ਕੱਟ ਵੀ ਕਰ ਸਕਦੇ ਹੋ ਇੱਥੇ ਔਨ ਵੀ ਕਰ ਸਕਦੇ ਹੋ ਠੀਕ ਆ ਤੇ ਹੁਣ ਜੇ ਆਪਾਂ ਇਹਨਾਂ ਦੀ ਬੈਟਰੀ ਦੀ ਗੱਲ ਕਰੀਏ ਤਾਂ ਤੇ ਇੱਥੇ भी ਪਲੱਗ दिता ਹੋਇਆ ਵਾ ਜਿਹੜੇ ਆਪਣੇ ਫਿਊਜ਼ ਹੁੰਦੇ ਆ ਜੇ ਬੈਟਰੀ ਤੇ ਕੋਈ ਉਹ ਨਹੀਂ ਅਸਰ ਪੈਂਦਾ ਜੇ ਸਭ ਤੋਂ ਪਹਿਲਾਂ ਉੱਡੂਗਾ ਤਾਂ ਇਹਦਾ ਜਿਹੜਾ ਪਲੱਗ ਉਹੀ ਉੱਡੂਗਾ ਠੀਕ ਆ ਤੇ ਆਹ ਬੈਟਰੀ ਆ ਜਿਹੜੀ ਇੰਦੀ ਦਿੱਤੀ ਹੋਈ ਆ ਤੇ ਇਹ 60 ਔਟ ਦੀ ਹੈ ਨਾ ਹਾਂ 60 60 ਏ ਵੀ ਲਿਖਿਆ ਹੋਇਆ ਵਾ ਉਹ ਬੋਲਾ ਤੇ ਘੈਂਟ ਬੈਟਰੀ ਆ ਤੇ ਇਹਦਾ ਜਿਹੜਾ ਹੈਗਾ ਚਾਰਜਿੰਗ ਮੈਨ ਲੱਗਦਾ 60 ਤੋਂ 80 ਤੇ ਜੇ ਆਪ यूज़ करने ਕਰਨ ਦਾ ਤਰੀਕਾ ਮੈਨੂੰ ਆ ਸਭ ਤੋਂ ਜ਼ਿਆਦਾ ਜਿਹੜੀ ਚੀਜ਼ ਆ ਉਹ ਘੈਂਟ ਲੱਗੀ ਆ ਵੀ ਜਿਹੜੀ ਇੱਥੋਂ ਤੁਸੀਂ ਪਾਵਰ ਨੂੰ ਕੱਟ ਤੇ ਔਨ ਕਰ ਸਕਦੇ ਹੋ ਤੇ ਜੇ ਇਹਦੀ ਆਪਾਂ ਕਪੈਸਿਟੀ ਵੇਖੀ ਜਾਈਏ ਤਾਂ ਬੜੇ ਆਰਾਮ ਨਾਲ ਇੱਕ ਹੈਮ ਹੈਲਮਟ ਕਹਿੰਨਾ ਇੱਕ ਬੜੇ ਆਰਾਮ ਨਾਲ ਹੈਲਮਟ ਇਹਦੇ ਵਿੱਚ ਆ ਜਾਊਗਾ ਤੇ ਫਿਰ ਜੇ ਕੋਈ ਹੋਰ ਵੀ ਤੁਸੀਂ ਇਥੇ ਦੂਜੀ ਹੁਣ ਚੀਜ਼ ਕਰੋ ਜਿਹੜੀ ਇਹ ਐਪ ਤੇ ਵਗੈਰਾ ਦਿੱਤਾ ਹੋਇਆ ਸਾਰਾ ਕੁਝ ਠੀਕ ਹੈ ਤੇ 5 ਸਾਲ ਦਾ ਬੀਮਾ 5 ਸਾਲ ਦਾ ਬੀਮਾ ਜਿਹੜਾ ਉਸ ਕੰਪਨੀ ਵੱਲੋਂ ਸਕੂਟੀ ਦਿੰਦੀ ਹੈ ਤੇ ਇਹ ਕੰਪਨੀਆਂ ਇਹ ਚਾਈਨੀਜ਼ ਨਹੀਂ ਗਈ ਹਾਂ ਇੰਡੀਆ ਸਭ ਤੋਂ ਜਿਹੜੀ ਵਧੀਆ ਜਿਹੜੀ ਚੀਜ਼ ਤੇ ਤੁਸੀਂ ਜਿੰਨਾ मर्जी ਵਿੱਚ ਸਮਾਨ ਰੱਖ ਸਕਦੇ ਹੋ तो एक चीज ਇੱਕ जरूरी है ਜ਼ਰੂਰੀ स्कूटियां ਇਹ ਸਕੂਟੀਆਂ ਦੇ ਰਜਿਸਟ੍ਰੇਸ਼ਨ ਨਹੀਂ ਹੁੰਦੀ ਇਹਨਾਂ ਦਾ ਕੋਈ ਨੰਬਰ ਵਗੈਰਾ ਨਹੀਂ ਲੱਗਦਾ ਤੇ ਕੋਈ ਵੀ ਕੰਪਨੀ ਵੱਲੋਂ ਨੰਬਰ ਨਹੀਂ ਆਉਂਦਾ ਤੇ ਦੂਜੀ ਚੀਜ਼ ਭਰਾ ਦੇ ਕਹਿੰਦਰਾ 5 ਸਾਲ ਦੀ ਵਾਰੰਟੀ ਹੈ 5 ਸਾਲ بیمਾ ਤੇ ਵਾਰੰਟੀ ਦਾ ਬੀਮਾ ਤੇ 3 ਸਾਲ ਦੀ ਵਾਰੰਟੀ ਹੈ ਤੇ ਤੁਸੀਂ ਕਿੰਨੇ ਦੀ ਲਈ ਸੀਗੀ ਅਸੀਂ 75500 ਦੀ ਲਈ ਸੀ ਹੁਣ 81200 ਦੀ ਆ ਹਾਂ 75500 ਰੁਪਏ ਦੀ ਇਹ ਸਕੂਟੀ ਜਦੋਂ ਉਹਨਾਂ ਨੇ ਲਈ ਸੀ ਕਿੰਨੀ ਦੇਰ ਹੋ ਗਈ ਤੁਸੀਂ ਫਿਰ ਵੀ ਵੇਖੋ ਵੀ ਇਹਦੀ ਵੈਲਿਊ ਜ਼ਿਆਦਾ ਤੇ ਲੋਕ ਜ਼ਿਆਦਾ ਪਸੰਦ ਕਰਦੇ ਪਿਆ ਤੇ ਪ੍ਰੋਪਰਸ ਜਿਹੜੀ ਸਕੂਟੀ ਦਾ ਤੁਹਾਨੂੰ ਮੈਂ ਫਿਰ 올 ਓਵਰ ਓਵਰਵਿਊ ਦੇਦਾ ਤੇ ਇਹ ਨਹੀਂ ਹੈਗਾ ਵੀਡੀਓ ਚ ਜੇ ਤੁਸੀਂ ਵੇਖੋਗੇ ਵੀ ਨਿੱਕੀ ਜੀ ਲੱਗਦੀ ਹੈ ਜਿੱਦਾਂ ਐਕਟਿਵਾ ਚੋੜੀ ਆ ਓਨੀ ਹੀ ਇਹ ਸਕੂਟੀ ਵੀ ਚੋੜੀ ਆ ਤੇ ਹਾਂ ਉਦਾਂ ਵੇਖਣ ਨੂੰ ਕੋਈ ਜੱਜ ਨਹੀਂ ਕਰ पेट्रोल ਵਾਂਗੂੰ ਹੀ ਲੱਗਦੀ ਆ ਤੇ ਇੱਧਰ ਆਪਣੇ ਚਾਰਜਿੰਗ ਵਾਲਾ ਕੇਬਲ ਉਹ ਦਿੱਤਾ ਹੋਇਆ ਪੁਆਇੰਟ ਤੁਸੀਂ ਚਾਰਜ ਲਾ ਸਕਦੇ ਹੋ ਇੱਥੇ ਤੇ ਬਹੁਤ ਘੰਟ ਵਧੀਆ ਦਿੱਤਾ ਹੋਇਆ ਤੇ ਤੁਹਾਨੂੰ ਕੋਈ ਦਿੱਕਤ ਤਾਂ ਨਹੀਂ ਆਈ ਜਦੋਂ ਦੀ ਸਕੂਟੀ ਲਈ ਹੋਈ ਬਹੁਤ ਵਧੀਆ ਬਹੁਤ ਬਹੁਤ ਸਾਡਾ ਤਾਂ ਯਾਰ ਖਰਚਾ ਬਚ ਗਿਆ 5000 ਕਿਲੋਮੀਟਰ 4000 ਚੱਲ ਗਈ ਆ ਸਾਡੇ ਨੂੰ ਤਾਂ ਮੋਟਰਸਾਈਕਲ ਤੇ 8000 ਦਾ ਤੇ ਇਹ ਚੀਜ਼ ਦਾ ਤੇ ਇੱਕ ਸਭ ਤੋਂ ਵੱਡੀ ਚੀਜ਼ ਹੋਰ ਦੋ ਜਣੇ ਭਾਰੇ ਬੰਦੇ ਬੈਠੇ ਤੇ ਤੀਜਾ ਬੰਦਾ ਨਹੀਂ ਬਹਿ ਸਕਦਾ ਦਬਦੀ ਜਮਾ ਨਹੀਂ ਪੂਰੇ ਉਦਾਂ ਹੀ ਚੱਲਦੀ ਹੈ ਜਿੱਦਾਂ ਪੈਟਰੋਲ ਵਾਲੀ ਚੱਲਦੀ ਹੈ ਤੇ ਬਹੁਤ ਘੈਂਟ ਆ तो ਜਿਹੜੇ ਨੇ ਟਾਇਰ ਆ भी ਵੀ ਪ੍ਰੋਪਰ ਚੋੜੇ ਪਾਏ ਹੋਏ ਆ ਇਹ ਨਹੀਂ ਹੈਗਾ ਹਾਂ ਵੀ ਟਾਇਰ ਪੈਂਚਰ ਹੋ ਗਿਆ ਤਾਂ ਤੁਹਾਨੂੰ ਔਖਾ ਹੋ ਜਾਊਗਾ ਤੇ ਮੋٹے ਟਾਇਰ ਪਾਏ ਹੋਏ ਆ ਅੱਗੇ ਵੀ ਦੇਖੋ ਤੇ ਮਗਰ ਵੀ ਦੇਖੋ ਇਹ ਸੀਗੀ ਸਾਡੀ ਅੱਜ ਦੀ ਵੀਡੀਓ ਤੇ ਜੇ ਹੋਪ ਤੁਹਾਨੂੰ ਵਧੀਆ ਲੱਗੇ ਤੇ ਆ ਨਾਲ ਸਾਡਾ ਆਪਣਾ ਬ੍ਰਾਂਡਡ ਰਾਇ ਤੇ ਬਾਈ ਦਾ ਚੈਨਲ ਆ ਤੇ ਹੋਪ ਤੋਂ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਸਬਸਕ੍ਰਾਈਬ ਜ਼ਰੂਰ ਔਰ कर ਕਰ ਦਿਓ लाइक जरूर कर ਕਰ ਦਿਓ चैनल ਚੈਨਲ ਨੂੰ ਵੀ कर ਕਰ ਦਿਓ ਤੇ ਬੈਲ ਆਈਕਨ ਨੂੰ ਨਾ ਭੁੱਲਿਓ ਕਸਾਹ ਦਿਓ ਮੇਰੇ ਵੀਰੋ ਕਸਾਹ ਦਿਓ ਬਟਾ ਫਟ ਕਰ ਦਿਓ